ਸੱਚਾ ਮਿੱਤਰ ਕੀ ਹਾਲ ਚਾਲ ਕਰਦੇ ਨਵੇਂ ਵੀਡੀਓ ਦੀ ਸ਼ੁਰੂਆਤ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਰਸਤੇ 'ਤੇ ਚੱਲਦੇ-ਚੱਲਦੇ स्टार्ट की ਹੈ ਕਿਉਂਕਿ ਆਪਾਂ ਹੁਣੇ ਕੰਮ ਤੋਂ ਵੇਲੇ ਹੋਏ ਸੀ ਕਿ ਤੇ ਹੁਣ ਆਪਾਂ ਚੱਲਨੇ ਆਂ ਬਾਸ ਛੱਡੇ ਤੇ ਬਾਸ ਛੱਡੇ ਜਾ ਕੇ ਉੱਥੋਂ ਫਿਰ ਬਾਸ ਲੈਣੇ ਆ ਤੇ ਬਾਸ ਲੈ ਕੇ ਤੇ ਫਿਰ ਆਪਾਂ ਚੱਲਦੇ ਆਂ ਘਰੇ ਤੇ ਵਿੱਚ ਮੰਮੀ ਦਾ ਵੀ ਫੋਨ ਆਈ ਜਾਂਦਾ ਕਿਉਂਕਿ ਲੇਟ ਕਾਫੀ ਹੋ ਗਿਆ ਹਨ ਤੇ ਤੇ ਮੈਨੂੰ ਐ ਡਰ ਜਾ ਵੀ ਲੱਗ ਜਾਂਦਾ ਵੀ ਕਿਤੇ ਮੇਰਾ ਹੱਥ ਹੋਣਾ ਹੈ ਕੋਈ ਫੋਨ ਖੋ ਕੇ ਤੇ ਕਿਤੇ ਲੈ नाल ਜਾਵੇ ਪਰ भी कर रहे हैं ਵੀ ਕਰ ਰਹੇ ਆ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਬੱਸ ਸਟੈਂਡ ਦੇ ਕੋਲੇ ਮੈਂ ਪਹੁੰਚ ਗਿਆ ਵਾਂ ਇੱਧਰ ਮੈਂ ਜਾ ਰਿਹਾ ਸੜਕ ਤੇ ਇੱਧਰ ਬੱਸ ਸਟੈਂਡ ਆ ਵੇਖੋ ਤੇ ਜੈਸੇ ਮੈਂ ਇੱਕ ਚੀਜ਼ ਸੋਚ ਰਿਹਾ ਇੱਥੋਂ ਬਸ ਕੰਨ ਨੇ ਟੱਪਨੇ ਆਪਾਂ ਸਿੱਧਾ ਉੱਤੋਂ ਦੀ ਘੁੰਮ ਕੇ ਹੀ ਜਾਵਾਂਗੇ ਤੇ ਚਲੋ ਵੇਟ ਐਂਡ ਬੋਜ ਮਿਲਦੇ ਆ ਆ ਸਾਡੇ ਮੁਕਸਰ ਦਾ ਬੱਸ ਸਟੈਂਡ ਆ ਇਧਰ ਬਾਜ਼ਾਰ ਨੂੰ ਚੱਲ ਜਾਂਦੀ ਸੜਕ ਇਧਰ ਬੱਸ ਸਟੈਂਡ ਦੇ ਪਾਸੇ ਆ ਜਾਂਦੀ ਆ ਸਾਰਾ ਆ ਸਾਰਾ ਬੱਸ ਸਟੈਂਡ ਆ ਇਧਰ ਬਾਜ਼ਾਰ ਨੂੰ ਚੱਲ ਜਾਂਦੀ ਸੜਕ ਤੇ ਆ ਸਾਰਾ ਬੱਸ ਅੱਡਾ ਵਾ ਤੇ ਤੇ ਫਾਈਨਲੀ ਆਪਾਂ ਜਿਹੜਾ ਬੱਸ ਅੱਡੇ ਦੇ ਵਿੱਚ ਐਂਟਰ ਕਰ ਗਏ ਆ ਤੇ ਇਧਰੋਂ ਚੰਡੀਗੜ੍ਹ ਵਾਲੇ ਨੂੰ ਬੱਸ ਚੱਲਦੀ ਆ ਤੇ ਇਧਰਲੇ ਪਾਸੇ ਸਾਰਾ ਬੱਸ ਅੱਡਾ ਆ ਗਿਆ ਤੇ ਹੁਣ ਆਪਾਂ ਨੂੰ ਉਹ ਪਰਲੇ ਪਾਸੇ ਪਰਲੇ ਪਾਸੇ ਜਾਣਾ ਪੈਣਾ ਕਿਉਂਕਿ ਆਪਣੇ ਜਲਾਲਾਬਾਦ ਨੂੰ ਜਿਹੜੀ ਬੱਸ ਉਧਰ ਲੱਗੂਗੀ ਚਲੋ ਚੱਲਦੇ ਆ ਆਜੋ ਬੱਸ ਸਟੈਂਡ ਦੇ ਵਿੱਚ ਆਪਾਂ ਤਾਂ ਗਏ ਤੇ ਜਿਹੜੀ ਸੁਣ ਨਹੀਂ ਰਹੀ ਤੇ ਨਾ ਮੈਨੂੰ ਸੁਣ ਰਹੀ ਐ ਬਾਕੀ ਵੇਖੋ ਜਾ ਕੇ ਕੀ ਬਣਦਾ ਵਾ ਆਪਾਂ ਹੁਣ ਆਉਦੀ ਬਸ ਤੇ ਪਹੁੰਚ ਜੀਏ ਫਿਰ ਮਿਲਦੇ ਆ ਤੁਹਾਨੂੰ ਕਰਦੇ ਆ ओरी ਆਪਣੀ ਬਸ न्यू ਆ ਔਰੀ ਇਹ ਔਰੀ ਨਿਊ ਪਿੱਪਲ ਔਰੀ ਬਾਦਸ ਆਪਣੇ ਨਿਊ ਪਿੱਪਲ चलो ਹੁਣ ਤੁਹਾਨੂੰ ਮਿਲਦਾ ਰੋਕ ਕੇ ਬੱਸ ਚੱਲਣ ਦੀ ਵੇਟ ਆ ਫਿਰ ਮਿਲਦਾ ਤੇ ਬੱਸ ਚੱਲਣ ਦੇ ਵਿੱਚ ਚੁੱਪ ਕਰ ਜਾਓ ਤਾਂ ਬੱਸ ਚੱਲਣ ਨੂੰ ਵਿੱਚ ਹਲੇ ਟਾਈਮ ਲੱਗੂਗਾ ਆਪਾਂ ਥੋੜਾ ਜਿਹਾ ਇੱਥੇ ਰੁਕੇ ਸੀਗੇ ਤੇ ਅਨਾਉਂਸਮੈਂਟ ਥੋੜਾ ਜਿਹਾ ਫਿਰ ਖਾਰੀ ਆ ਤੇ ਤੁਹਾਨੂੰ ਵੀ ਆਵਾਜ਼ बाकी ना पूरी वीडियो ਵੇਖਿਓ ਸਕਿਪ ਨਾ ਕਰਿਓ ਤੇ ਤੁਹਾਨੂੰ ਮਿਲਦਾ ਮੈਂ ਬਾਤ ਜਦੋਂ ਚੱਲੂਗੀ ਉਦੋਂ ਤੇ ਬਸ ਚਪਾ ਕੇ ਬੈਠ ਗਏ ਆ ਤੇ ਬਸ ਹੁਣ ਚੱਲੂਗੀ 10-15 ਮਿੰਟ ਤੱਕ ਤੇ ਬਾਹਰ ਦਾ ਵਿਊ ਵੇਖੋ ਤੁਸੀਂ ਇੱਧਰ ਸ਼ਾਮ ਦਾ ਟਾਈਮ ਹੋ ਗਿਆ ਤੇ ਸਵਾ 6 ਹੁਣ ਦੇਖਦੇ ਆਂ ਕਦੋਂ ਬਸ ਚੱਲੂਗੀ ਤੇ ਫਿਰ ਦਵਾ-ਦਵਾ ਘਰੇ ਜਾਈਏ ਤੇ ਮਿਲਦੇ ਹੁਣ ਤੁਹਾਨੂੰ ਘਰੇ ਜਾ ਕੇ ਸਿੱਧਾ ਜਾਂ ਰਸਤੇ ਦੇ ਵਿੱਚ ਤਾਂ ਫਾਈਨਲੀ ਆਪਾਂ ਜਿਹੜਾ ਜਲਾਲਾਬਾਦ ਵਾਪਸ ਆ ਗਏ ਤੇ ਹੁਣ ਬਾਸਾ ਜਾਊਗੀ ਅਗਲੇ ਅਡੇ 'ਚ ਤੇ ਆਪਾਂ ਉੱਥੇ ਨਾਲ ਅਗਲੇ ਅਡੇ 'ਚ ਤੇ ਇੱਥੇ ਆਪਾਂ ਪਹੁੰਚ ਗਏ ਤੇ ਬਾਹਰ ਹੋਰ ਹੁੰਗਾ ਘੈਂਟ ਮੋਲਾਂ ਤੇ ਆਪਾਂ ਅਗਲੇ ਅੱਡੇ 'ਚ ਉਤਰਾਂਗੇ ਇੱਥੇ ਨਹੀਂ ਉਤਰਨਾ। ਆਇਦਰ ਮੇਰਾ ਬੈਗ ਪਿਆ ਵਾ। ਬਾਬਾ ਦਾ ਬਾ ਬੋਤਲ ਲੱਗਾ ਵਾ। ਇਧਰੋਂ ਸਿੱਧਾ ਫਾਜ਼ਿਲਕਾ ਨੂੰ ਜਾਂਦੇ ਆ ਇਧਰ ਸਿੱਧਾ ਫਰੋਇਪੁਰ ਤੇ ਭਰਾਣਾਂ ਨਾਲੀ ਸਵੇਰੇ ਆਪਾਂ 6:00-10:00 ਤੇ ਵਾਪਸ ਆਉਣਾ ਵਾ। ਠੀਕ ਆ? पका 6:10 ਤੇ ਨਾ ਹਾਂ ਹਾਂ ਬਾਤ लेट 2 ਮਿੰਟ ਲੇਟ ਭਾਵਾਂ ਜੇ ਪਹਿਲਾਂ ਨਹੀਂ ਚਲਦੇ ਬਾ ਮਾੜੇ ਲਾਈਟਾਂ ਨੇ ਤੇ ਵੇਖ ਲਿਓ ਹੈ ਤੇ ਬਾਈ ਤੋਂ ਆਪਾਂ ਟਾਈਮ ਪੁੱਛ ਲਿਆ 6:12 ਤੇ ਆਪਾਂ ਫੇਰ ਵਾਪਸ ਜਾਣਾ ਜੌਣੇ ਤੇ ਥੱਲੇ ਉਤਰਦੇ ਆ ਤੇ ਚੱਲਦੇ ਆ ਘਰੇ ਲੇਟ ਬਹੁਤ બસ چلے گی ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਲੋ ਜੀ ਤੇ ਸੜਕ ਕ੍ਰੋਸ ਕਰ ਲਈ ਤੇ ਠੰਡ ਇੰਨੀ ਕਿ ਜ਼ਿਆਦਾ ਹੋ ਗਈ ਆ ਮੈਂ ਨਾ ਉੱਪਰ ਪਾਉਣ ਵਾਸਤੇ ਜਿਹੜਾ ਉਹ ਬੈਗ ਚ ਦੇ ਵਿੱਚ ਰੱਖ ਲਿਆ ਤੇ ਇੰਨੀ ਜ਼ਿਆਦਾ नहीं लगी ਠੰਡ पर ਹੁਣ ਜਦੋਂ ਬਾਹਰ ਉਤਰਿਆ ਨਾ ਹਵਾ ਲੱਗ ਚੱਲੀ ਜਾਂਦੀ ਆ ਤੇ ਠੰਡ ਪੂਰੀ ਆ ਹਨਾ ਤੇ ਇੱਥੋਂ ਆਪਣਾ ਸਿਰਫ ਘਰ ਹੈਗਾ ਬਾ 2 ਮਿੰਟ ਦੀ ਦੂਰੀ ਬਾ 2-3 ਮਿੰਟ ਹੀ ਲੱਗਦੇ ਇੱਥੋਂ ਜਾਣ ਵਾਸਤੇ ਆਪਾਂ ਨੂੰ ਘਰੇ ਤੇ ਵਧੀਆ ਲੱਗ ਜਾਂਦਾ ਤੇ ਚਲੋ ਤੇ ਓਕੇ ਬਾਏ ਬਾਏ ਤੁਹਾਨੂੰ ਇੱਕ ਬੰਦੇ ਨਾਲ ਮਲਾ ਦਿੱਗੇ ਕਿਹ ਆ ਵਧੀਆ ਹੋਰ ਆਹ ਕੌਣ ਹੈ ਬੰਦਾ ਬੰਦਾ ਨਹੀਂ ਉਹ ਕੌਣਾ ਹੈ ਹਾਂ ਨਾ ਹੈ ਨਹੀਂ ਬੰਦਾ ਉਹ ਕੌਣਾ ਹੈ ਬਲਾ ਸੱਚੀ ਨਹੀਂ ਬਖਾਉਣਾ ਬੰਦਾ ਤੇ ਇਹ ਆਪਣਾ ਖਾਸ ਜਿੰਨਾ ਤੋਂ ਮੈਂ ਵਾਲ ਕਟਾਉਣਾ ਹੁੰਦਾ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਵੀ ਮਿਲ ਲਿਆ ਤੇ ਹੁਣ ਆਪਾਂ ਸਿੱਧਾ ਬਸ ਘਰੇ ਆ ਘਰੇ ਜਾ ਕੇ ਕਿਉਂਕਿ ਇੱਥੇ ਜਿੰਨੇ ਜਿੰਨੇ ਅੱਗੇ-ਅੱਗੇ ਆਈ ਜਾਣਗੇ ਸਾਰੇ ਜਾਣਦੇ ਆਪਾਂ ਨੂੰ ਤੇ ਹੁਣ ਫਾਈਨਲੀ ਸਿੱਧਾ ਘਰੇ ਜਾ ਕੇ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆਪਣੇ ਜਾ ਜਲਾਲਾਬਾਦ ਦੀ ਆਪਣੇ ਘਰੇ ਜਾਣ ਤੋਂ ਪਹਿਲਾਂ ਇੱਕ ਇਹ ਆਪਣੇ ਓਪਨ ਥੀਏਟਰ ਬਣਿਆ ਹੋਇਆ ਇੱਥੇ ਮੂਵੀ ਲੱਗਦੀ ਰਹਿੰਦੀ ਆ ਤੇ ਸ਼ਾਮ ਨੂੰ ਮੂਵੀ ਲੱਗੀ ਹੁੰਦੀ ਆ ਲੋਕ ਆਉਂਦੇ ਆ ਮੂਵੀ ਵੇਖਦੇ ਆ ਸ਼ਾਮ ਨੂੰ ਤੇ ਇਹ ਲਗਾਤਾਰ ਚੱਲਦੀ ਰਹਿੰਦੀ ਆ ਮੂਵੀ ਮਤਲਬ ਚੱਲੀ ਜਾਂਦੀ ਰਹਿੰਦੀ ਆ ਮੂਵੀ ਤੇ ਆ ਤੇ ਫਾਈਨਲੀ ਆਪਾਂ ਘਰੇ ਆ ਗਏ ਤੇ ਮੰਮੀ ਸੁੱਤੇ ਪਿਆ ਸੁੱਤੀ ਨਹੀਂ ਮੈਂ ਵੇਖੋ ਵੇ ਜੀ ਪਈਆ ਕਿਵੇਂ ਕੀ ਕਰੀ ਜਾਂਦੇ ਹੱਥ ਦੇ ਵਿੱਚ ਵੇਖੋ ਚਾਹ ਚੂਪੀਨੇ ਆ ਚੇਂਜ ਕਰਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਤੇ ਹੋਰ ਦੱਸੋ ਕਿਵੇਂ ਲੱਗਾ ਓਏ ਹੋਏ ਘਰ ਸੁੰਨਾ ਸੁੰਨਾ ਲੱਗਿਆ ਤਾਂ ਸੀ ਮੈਂ ਅੱਛਾ ਚਲੋ ਸਵੇਰੇ ਫੇਰ ਆਪਾਂ 6 ਵਜੇ ਫੇਰ ਚੱਲ ਜਾਣਾ ਕੱਲ ਨੂੰ ਫੇਰ ਸ਼ਾਮ ਨੂੰ ਆਵਾਂਗੇ ਇਹ ਹੀ ਡਿਊਟੀ ਡਿਊਟੀ ਦਾ ਜਿਹੜਾ ਆਪਣਾ ਰੁਟੀਨ ਚੱਲੀ ਜਾਂਦਾ ਵਾ ਇਸੇ फिर ਮਿਲਦੇ ਆ ਨਾਲੇ ਫਿਰ ਬਾਅਦ ਚ ਰੋਟੀ ਖਾਵਾਂਗੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਪੂਰੀਆਂ ਗੱਲਾਂ ਕਰਾਂਗੇ ਹਣ ਦੁੱਖ ਸੁੱਖ ਸਾਂਝੇ ਕਰਾਂਗੇ ਤੇ ਦਿਲ ਸਾਂਝੇ ਕਰਾਂਗੇ ਤੇ ਚਲੋ ਮਿਲਦੇ ਆ